ਆ ਦੇਖ ਲੋ ਭਰਾਵੋ ਆਉਣ ਵਾਲੇ ਟਾਈਮ 'ਚ ਪਾਣੀ ਬਿਨਾ ਪੰਜਾਬ ਦੇ ਕੀ ਹਾਲਾਤ ਹੋਣਗੇ ਸੋਨੂੰ ਇਹ ਸਾਰਾ ਕੁਝ ਆ ਦੇਖੋ ਆ ਜਿਹੜਾ ਆ ਇਹ ਪਟਿਆਲੇ ਵਾਲੀ ਭਾਖੜਾ ਕੀ ਇਹ ਹਰਿਆਣੇ ਦਾ ਹਰਿਆਣੇ ਦਾ ਪਹਿਲਾ ਪਿੰਡ ਆ ਗਿਆ ਪਿੰਡ ਨੂੰ ਜਾਂਦੇ ਆ ਪਾਣੀ ਲੈ ਕੇ ਆ ਤੋਂ ਇੱਥੋਂ ਜਾਂਦਾ ਤੇ ਪੀਣ ਨੂੰ ਵੀ ਇਹ ਖੇਤਾਂ ਦਾ ਛੱਡੋ ਹੁਣ ਪੀਣ ਨੂੰ ਵੀ ਹੈ ਨਹੀਂਗਾ ਹਾਂ ਉਹ ਕੁਝ ਆ ਆ ਦੇਖੋ ਦਰਵਾਜ਼ੇ ਦਰਵਾੜੇ ਇਹਨਾਂ ਨਾਲ ਹਾਂ ਕਿਨੇ ਆ ਕਿੱਥੇ ਲੈ ਕੇ ਚੱਲੇ ਪਾਣੀ ਪੱਠੇ ਦੇ ਆਦੇ ਵਾਸਤੇ ਪੀਣ ਵਾਸਤੇ ਪੱਠੇ ਦੇ ਪੀਣ ਵਾਸਤੇ ਲੈ ਕੇ ਜਾ ਰਿਹਾ ਦੇਖ ਹਾਂ ਪੰਜਾਬ ਵਾਲੇ ਪੀ ਰਹੇ ਆ ਅੱਖੀਂ ਦੇਖ ਕੇ ਪੀ ਰਹੇ ਆ ਅੱਖੀਂ ਦੇਖ ਕੇ ਇੱਕ ਤਾਂ ਆਪਾਂ ਕਹਿੰਦੇ ਨਾ ਵੀ ਉਤੋਂ ਆਪਣਾ ਹਰੀਕੇ ਪਤੋਂ ਤੁਸੀਂ ਦੇਖਿਆ ਵਿਆਸ ਦੇ ਵਿੱਚ ਕਿੰਨਾ ਕਿੰਨਾ ਗੰਦਾ ਪਾਣੀ ਪੈਂਦਾ ਪਰ ਉਹ ਉਹਨਾਂ ਨੇ ਲੋਕਾਂ ਨੇ ਅੱਖੀਂ ਪੈਂਦਾ ਦੇਖਿਆ ਨਹੀਂ ਪਾਣੀ ਫੋਟੋਆਂ ਬੁੱਢੂਆਂ ਜਰੂਰ ਦੇਖੀਆਂ ਪਹਿਲੇ ਤੋਂ ਅੱਖੀਂ ਇੱਥੇ ਆ ਪਾਖੜਾ ਦਾ ਪਾਣੀ ਆ ਰਿਹਾ ਉਹ ਪਟਿਆਲੇ ਵਾਲੀ ਦਾ ਦੇਖੋ ਇਹ ਪਾਣੀ ਵਿਖਾ ਢਿੱਲੋ ਆ ਪਣੀ ਹੈ ਨਾ ਹਾਂ ਦੇਖੋ ਲਾਲ ਬਾਹਰ ਕਿਦਾਂ ਮਾਰ ਕੇ ਛੱਡੀ ਢਿੱਲੋ ਢਾਹ ਢਿੱਲੋ ਇਹ ਫਿਰ ਇੱਧਰ ਸਾਰੇ ਪੰਜਾਬ ਵਾਲੇ ਲੈ ਕੇ ਜਾਂਦੇ ਆ ਇਹ ਤੇ ਹੋਰ ਸਾਰੇ ਪਿੰਡਾਂ ਹੈ ਹੀ ਨਹੀਂ ਜਦੋਂ ਹੱਲ ਹੀ ਆ ਜਾਮਾ ਜ਼ਹਿਰ ਆ ਹਾਂ ਜ਼ਹਿਰ ਪਾਣੀ ਆ ਆ ਇਧਰ ਢਿੱਲੋ ਕੇ ਪਿੰਡਾਂ ਚ ਖਾਰਾ ਪਾਣੀ ਆ ਲੋ ਫਿਰ ਆ ਲੈ ਦੇਖ ਲੋ ਜਮਾ ਸੀਵਰੇਜ ਹੀ ਆ ਦੇਖ ਦੇਖ ਲਈ ਤੂੰ ਹਾਲਾਤ ਕੀ ਹੋਣਗੇ ਹਾਲਾਤ ਕੀ ਹੋਣਗੇ ਪੰਜਾਬ ਦੇ ਵਿੱਚ ਨਾ ਹੁਣ ਇੱਕ ਪਰਾਮਾ ਨੂੰ ਕਹਨੇ ਆ ਜਿਹੜਾ ਕਹਿੰਦਾ ਅਸੀਂ ਬਾਣ ਠੰਡਾ ਕਰਦੇ ਆ ਵੀ ਹੌਣ ਵਾਲਾ ਠੰਡਾ ਕੀਤਾ ਤੁਹਾਡਾ ਰਹਿ ਜੂ ਉਦੋਂ ਤੱਕ ਠੰਡਾ ਆ ਮੋਟਰਾਂ ਛੱਡ ਕੇ ਆ ਛੱਡ ਲਓ ਮੋਟਰ ਪਰ ਬੇਲੀ ਟੋਟਾ ਪੈਂਦਾ ਤੇ ਜਿਹੜੀ ਆਪਣੀਆਂ ਨਹਿਰ ਰਾਸਤਾਨ ਵਾਲੇ ਪੱਕੀ ਕਰਕੇ ਲਗਾਏ ਆ ਇੱਥੇ ਤਿੰਨ ਤਿੰਨ ਚਾਰ ਚਾਰ ਫੁੱਟ ਨੀਵਾ ਜਾਣ ਲੱਗਾ ਰੋਜ਼ ਪਾਣੀ ਹੋਣਾ ਕਾਰਨ ਕੀ ਹੈਗਾ ਜਿੱਦਾਂ ਨੂੰ ਪਤਾ ਅੱਗੇ ਰਿਸਦਾ ਸੀਗਾ ਪਾਣੀ ਮਿੱਠੇ ਹੁੰਦੇ ਸੀਗੇ ਨਹਿਰਾਂ ਦੇ ਨਾਲ ਨਾਲ ਹੁਣ ਉਹ ਹੁਣ ਉਹ ਨਹਿਰ ਦਾ ਵੀ ਪਾਣੀ ਜਮਾ ਨਾਲ-ਨਾਲ ਸਾਰਾ ਏਰੀਆ ਹੀ ਮਰ ਜੂਗਾ ਜਿਹੜੇ ਨਾਲ-ਨਾਲ ਰਹਿੰਦੇ ਸੀਗੇ ਅਗਲੇ ਤਾਂ ਬੰਦ ਕਰਕੇ ਲੈ ਕੇ ਜਮਾ ਨਹਿਰ ਨੂੰ ਆਹ ਦੇਖ ਲੋ ਕਦੇ ਕਹਿੰਦੇ ਹੁੰਦੇ ਸੀ ਇੱਥੇ ਵੀ ਗੱਲ ਕਰਦੇ ਹੁੰਦੇ ਜਿੱਥੇ ਉਹ ਨਹਿਰ ਦੀ ਧਾਰ ਚੱਲਦੀ ਆ ਕਦੇ ਕੁੱਕੀ ਨਹੀਂ ਸੀ ਬੰਦ ਨਹੀਂ ਹੋਇਆ ਸੀ ਪਾਣੀ ਲਗਾਤਾਰ ਨੀਲਾ ਪਾਣੀ ਉਵੇਂ ਚੱਲਦਾ ਸੀਗਾ ਪਰ ਹੁਣ ਇੱਥੋਂ ਦੇ ਲੋਕਾਂ ਦੇ ਹਾਲਾਤ ਤੁਸੀਂ ਪੀਣ ਦੇ ਹਾਲਾਤ ਦੇਖ ਲਓ ਕੀ ਕੀ ਦੇ ਕੀ ਹੋਣਗੇ ਹਾਂ ਗੱਲ ਸਹੀ ਆ ਹਾਲਾਤ ਹੋਏ ਲੈ ਕੇ ਆਂਦੇ ਟੈਂਕ ਭਰ ਕੇ ਇਹ ਆ ਟੈਂਕ ਵਾਲਾ ਪਾਣੀ ਪੀਣਗੇ ਇਹ ਤੇ ਆ ਦੇਖ ਲਓ ਕਿਹੋ ਜਿਹਾ ਪਾਣੀ ਆ ਤੇ ਟਿੱਲੋ ਹੁਣ ਤੂੰ ਆਇਆ ਦੇਖ ਵੀ ਉਧਰ ਆਪਣੇ ਸਾਰੇ ਪੰਜਾਬ ਚ ਪਾਣੀ ਕਿਵੇਂ ਭਰੀ ਜਾਂਦੇ ਲੋਕ ਮੋਟਰਾਂ ਛੱਡੀਆਂ ਵੀ ਠੰਡਾ ਕਰਦੀਏ ਸੀ ਵੀ ਤੇ ਖੜੇ ਦਰਖਤ ਫੂਕ ਤੇ ਦਰਖਤਾਂ ਦੇ ਨਾਲ-ਨਾਲ ਕਿੰਨੇ-ਕਿੰਨੇ ਉਹਦੇ ਵਿੱਚ ਪੰਛੀ ਦੇ ਹੋਰ ਜਿਹੜੇ ਜਾਨਵਰ ਸੀ ਉਹ ਮਚਾਤੇ ਹਾਂ ਉਹ ਮਚਾਤੇ ਕਦੇ ਆਪਾਂ ਉਹਨਾਂ ਦੀਆਂ ਫੋਟੋਆਂ ਦੇਖਦੇ ਹੁੰਦੇ ਸੀ ਮੱਛਾਂ ਪੰਛੀਆਂ ਦੀਆਂ ਉਹਨਾਂ ਦੀ ਫਿਰ ਆਪਣੇ ਜਵਾਕਾਂ ਦੀਆਂ ਵੀ ਜਦੋਂ ਬੈਂਡ ਲੱ ਚੁੱਕ ਗਿਆ ਸੀਗੇ ਵਿਚਾਰੇ ਹਾਂ ਕੁੜੀ ਨੇ ਪਾਵੇ ਨੂੰ ਆਇਆ ਨਾ ਜੱਫੀ ਪਾ ਰੱਖੀ ਸੀਗੀ ਅੱਗ ਤੋਂ ਬਚਣ ਵਾਸਤੇ ਉਹਨੂੰ ਐ ਤੁਸੀਂ ਧੜਾ ਧੜਾ ਅੱਗ ਲਾਈ ਜਾਂਦੇ ਹੋ ਯਾਰ ਹੂੰ ਦਿਮਾਗ ਤੇ ਕਿਸੇ ਤਰ੍ਹਾਂ ਦਾ ਕੋਈ ਫੀਲ ਹੈ ਨਹੀਂ ਗਣਾ ਉਹ ਮੈਨੂੰ ਕਬੂਤਰ ਕੱਢਿਆ ਕਬੂਤਰ ਆਇਆ ਚਿੜੀ ਸੀਗੀ ਚਿੜੀ ਚਿੜੀ ਬੈਠੀ ਆ ਥੱਲੇ ਉਹਦੇ ਾਂਡੇ ਪਏ ਆ ਸਭ ਕੁਝ ਹਾਂ ਉਹ ਮਚਾਤਾ ਹਾਂ ਕਿੱਡਾ ਜਰ ਦੇਖੋ ਭਰਾਵੋ ਵੀ ਆਏ ਟੈਂਕਰ ਆਹੀ ਆਏ ਪਾਣੀ ਲੈ ਕੇ ਜਾਂਦੇ ਆ ਇਹ ਆ ਜੇ ਨਾ ਜਿਵੇਂ ਆਮ ਹੀ ਆਪਾਂ ਪਿੰਡਾਂ ਆ ਜਿਹੜੇ ਪਹਿਲਾਂ ਗਰੀਬ ਬੰਦੇ ਸੀਗੇ ਉਹ ਅਪ ਹੋ ਗਏ ਅਮੀਰ ਹੋ ਗਏ ਤੇ ਅਮੀਰ ਬਹੁਤ ਘਰ ਦੇਖਿਆ ਆਪਾਂ ਜਿਹੜੇ ਥੱਲੇ ਆ ਗਏ ਹਨਾ ਕਹਿੰਦੇ ਹੁਣੇ ਘਰ ਥੱਲੇ ਆ ਜਾਂਦੇ ਤੇ ਜਮਾ ਥੱਲੇ ਵਾਲੇ ਤਾਂ ਚੜ ਜਾਂਦੇ ਹੁਣ ਆਪਾਂ ਜਿਹੜੇ ਮਾੜਾ ਕਹਿੰਦੇ ਹੁੰਦੇ ਸਾਰੇ ਉਹ ਬਾਈ ਉਹਨਾਂ ਕੋਲੇ ਪਾਣੀ ਇੰਨਾ ਕੁ ਸਾਮੀ ਬੈਠਿਆ ਵਧੀਆ ਉਹ ਯੂਪੀ ਤੇ ਬਿਹਾਰ ਕੋਲੇ 5-7-7 ਫੁੱਟ ਤੇ ਪਾਣੀ ਆ ਹਾਂ ਉਹ ਗੱਡੀ ਪਾਸੇ ਕਰ ਲੋ 5-5-7-7 ਫੁੱਟ ਤੇ ਬਾਈ ਪਾਣੀ ਆ ਤੇ ਆਪਣੇ ਦੇਖ ਲੈ 4-5-500 ਫੁੱਟ ਤੇ ਗਿਆ ਪਾਣੀ ਆਪਣਾ ਜਮਾ ਖਾਲੀ ਹੋ ਜਾਣਾ ਪੰਜਾਬ ਕੁਸਤਾ ਬਾਹਰ ਨੂੰ ਜਾਈ ਜੰਨੇ ਆਪਾਂ ਉਸ ਆ ਆਪਾਂ ਆਪ ਹੀ ਧਰਤੀ ਹਟ ਪੰਜਾਬ ਵੀ ਖਾਲੀ ਕਰ ਲਿਆ ਹਾਂ ਸਾਰਾ ਪਾਣੀ ਕੱਢ ਲਿਆ ਨਹਿਰੀ ਪਾਣੀ ਵੀ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਹਾਂ ਜੇ ਮੰਨ ਕੇ ਆ ਕੇ ਹਾਲਾਤ ਦੇਖ ਲੈਣ ਚਾਹ ਹਫਤਾ ਕੁ ਦੇਣ ਜਿਹੜੇ ਬੰਦੇ ਖੁੱਲੀਆਂ ਮੋਟਰਾਂ ਛੱਡਦੇ ਆ ਵੀ ਉਹਨਾਂ ਦਾ ਦੇਲੀ ਘਟ ਜੂਗਾ ਹਾਂ ਬੰਦਾ ਕਹਿੰਦਾ ਮੈਂ ਦਿਵਾਕਾਂ ਵਾਸਤੇ ਜ਼ਮੀਨ ਛੱਡ ਕੇ ਜਾਵਾਂ ਮ ਹਰ ਵਾਰ ਪਾਲਾਂ ਜਵਾਕਾਂ ਵਾਸਤੇ ਹੋਰ ਪਾਲੋ ਪਰ ਜੇ ਪਾਣੀ ਨਾ ਛੱਡਿਆ ਤੁਸੀਂ ਜਾਂ ਹਵਾ ਨਾ ਛੱਡੀ ਫਿਰ ਤੁਹਾਡਾ ਛੱਡਣ ਦਾ ਕੋਈ ਫਾਇਦਾ ਨਹੀਂ ਗਾ ਜਦੋਂ ਇਹ ਹੀ ਨਾ ਰਹੀਆਂ ਫਿਰ ਘਰਬਾਰ ਤਾਂ ਹਾਂ ਮੰਦ ਕਿਸੇ ਕੰਮ ਦੀ ਨਹੀਂ ਰਹਿਗੇ ਨਾ ਹਾਂ ਲੋਜੀ ਦਾ ਜਰਾ ਇਹਨਾਂ ਨੂੰ ਗੱਲ ਸਹੀ ਹਾਂ ਜੰਦੇ ਸਾਰਾ ਦੇ ਨਹੀਂ ਚੱਲੀ ਜਾਂਦੇ ਉੱਥੇ ਆ ਤੇ ਫਿਰ ਪਾਖਰ ਬਣਿਆ ਹੋਇਆ ਤੇ ਖੱਡਾ ਮਿੱਟੀ ਸੁੱਤੀ ਹੋਈ ਆ ਪਾਣੀ ਹਾਂ ਨਾ ਹੋਵੇ हां भैया स्पेशली बने अच्छे आंधी आंदे हां जगਦਾ ਇਹਨਾਂ ਨਾਲ ਡੂੰਗਾ ਖੜਾ ਪਾਣੀ ਚੱਕੀ ਜਾਂਦੇ ਤੇ ਇਹ ਹਾਲਾਤ ਆ ਪਾਣੀ ਦੇ ਜੀ ਜਿਵੇਂ ਤੈਨੂੰ ਮੈਂ ਢਿੱਲੂ ਕਹਿੰਦਾ ਸੀ ਆ ਦੇਖ ਲੈ ਮਾਏ ਆਪਣੇ ਮੈਂ ਗੱਲ ਕਰਕੇ ਜਿਹੜਾ ਦਿਖਾਈ ਰੋੜੀ ਦਾ ਸਾਰਾ ਮਾਲ ਉੱਥੇ ਸਿੱੜਦਾ ਹੁਣ ਆਪਣੇ ਆਮ ਕਹਿ ਰਹੇ ਗੰਗਾ ਗਏ ਫੁੱਲ ਵਾਪਸ ਨਹੀਂ ਆਉਂਦੇ ਗੰਗਾ ਗਏ ਵਾਪਸ ਆਉਂਦੇ ਆ ਗੰਗਾ ਗਏ ਉੱਥੇ ਆਪਾਂ ਫੁੱਲ ਪਾਜਦੇ ਆਹ ਪਾਣੀ ਜਿਹੜੇ ਆ ਨਹਿਰ ਚ ਐਸੀ ਆ ਜਾਂਦਾ ਪਾਣੀ ਉਹ ਆਪਣੇ ਘਰਾਂ ਦੇ ਵਿੱਚ ਟੂਟੀਆਂ ਰਾਹੀਂ ਵਾਟਰ ਬਾਕਸ ਰਾਹੀਂ ਨਾਲ ਕਰਾਂਗੇ ਆਪਦੇ ਖੇਤਾਂ ਦੇ ਵਿੱਚ ਇੱਥੇ ਆ ਜਾਂਦੀ ਆ ਸੋ ਉਹ ਵੀ ਜਿੰਨਾ ਕੋ ਹੋ ਸਕਦਾ ਵੀ ਪਾਣੀ ਗੰਦਾ ਕਰਨ ਤੋਂ ਪਹਿਲੀ ਗੱਲ ਤਾਂ ਯਾਰ ਗਰੇਜ਼ ਕਰੋ ਹੁਣ ਬਹੁਤੇ ਘਰਾਂ ਦੇ ਨਾਲ ਕਰ ਹੈਗੇ ਜਿਹੜੇ ਮਨਸੂਏ ਨਹਿਰਾਂ ਦੇ ਉੱਤੇ ਆ ਖੁਕੇ ਹੋ ਗਏ ਮੀਟ ਵਾਲੇ दारू ਵਾਲੇ ਤਾਂ ਉਹਨਾਂ ਨੇ ਹੀ ਕਰਨਾ ਜੇ ਕਿਸੇ ਪਸ਼ੂ ਦੀ ਜ਼ਹਿਰ ਵੀ ਪੈ ਗਈ ਉਹ ਵੀ ਚੱਕ ਕੇ ਨਹਿਰ ਚ ਮਾਰਨੀ ਆ ਸਾਰਾ ਕੁਝ ਨਹਿਰ ਦੇ ਵਿੱਚ ਸੜਦੇ ਆ ਕੋਈ ਵੀ ਚੀਜ਼ ਕਟਰਾ ਬੱਚਾ ਹੋ ਗਿਆ ਤੇ ਪਰ ਉਦੋਂ ਬਾਅਦ ਦੇ ਵਿੱਚ ਜਿਹੜਾ ਕੈਮੀਕਲ ਵਾਲਾ ਪਾਣੀ ਸੀ ਆਪਾਂ ਕਹਿੰਦੇ ਨਾ ਨਹਿਰ ਦਾ ਪਾਣੀ ਲਾਤਾ ਸੀ ਜੀ ਬਾਗ ਨੂੰ ਹਾਂ ਉਹ ਨਹਿਰ ਦਾ ਕੰਮ ਉਹ ਕੈਮੀਕਲ ਆ ਤੇ ਉਹਦਾ ਬਾਗਬਾਹੀ ਦਾ ਸਾਰਾ ਬਾਗ ਮੱਚ ਗਿਆ ਤੇ ਉਹਨਾਂ ਦੇ ਜਵਾਕਾਂ ਦੇ ਦੱਸਿਆ ਵੀ ਕੀ ਕੀ ਹੋਊਗਾ ਰੇਹ ਘਰ ਦੇ ਵਿੱਚ ਐਡਾ ਬੁਰਾ ਹਾਲ ਹੋਇਆ ਪੈ ਕੈਂਸਰ ਨਾਲ ਮੈਂ ਕਹਿੰਦਾ ਜਿਵੇਂ ਕਹਿੰਦਾ ਸੀ ਹਸਪਤਾਲ ਬਣਾਦਾ ਜੇ ਹੁਣ ਇੱਕ ਪੈਂਚਰਾਂ ਵਾਲਾ ਚਾਰ ਮੇਖਾਂ ਸਿੱਟ ਕੇ ਤੇ ਮੁੜ ਕੇ ਆਖੇ ਮੈਂ ਪੈਂਚਰਾਂ ਦੀ ਦੁਕਾਨ ਕਰ ਲਈ ਜਾਂ ਪੈਂਚਰਾਂ ਦਾ ਕੰਮ ਕਰਦਾ ਸਾਰਾ ਕਰ ਲਿਆ ਫਿਰ ਉਸ ਬਾਅਦ ਆ ਕੇ ਜੀ ਛੋਟੇ ਵੱਡੇ ਹਸਪਤਾਲ ਦਿੱਤਾ ਹਾਂ ਗੱਲ ਸਹੀ ਆ ਜੇ ਪਹਿਲਾਂ ਕੈਂਸਰ ਤੋਂ ਇਹੀ ਬਚਾ ਲੈਂਦੇ ਆਪਾਂ ਇਹ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਪਾਣੀ ਪਾਣੀ ਬਚਾ ਲੈਂਦੇ ਤਾਂ ਫਿਰ ਇਹ ਡੇਢ ਹਸਪਤਾਲਾਂ ਦੇ ਖਰਚ ਕਰਨ ਦੀ ਲੋੜ ਨਹੀਂ ਸੀਗੀ ਤੇ ਇਹਨਾਂ ਨੇ ਪਹਿਲਾਂ ਵਧਾਇਆ ਕੰਮ ਫਿਰ ਇੱਥੋਂ ਤੱਕ ਇਹ ਲੈ ਕੇ ਆਇਆ ਫਰਾਹ ਹਾਲਾਤ ਦੇਖਣ ਆਲੇ ਆ ਮੈਂ ਨਿਊ ਚੈਨਲ ਵਾਲੇ ਭਰਾਵਾਂ ਨੂੰ ਵੀ ਕਹਿਣਾ ਸਰਕਾਰਾਂ ਨੂੰ ਵੀ ਕਹਿਣਾ ਦੇ ਵੀ ਆ ਚਲੋ ਠੀਕ ਆ ਆਪਾਂ ਕਹਿੰਦੇ ਆ ਤਰਸਦੇ ਪਰ ਜਿਹੜੇ ਕੋਲੇ ਉਹਨਾਂ ਨੂੰ ਕਹਿੰਦੇ ਵੀ ਬਚਾ ਲਓ ਜੇ ਜਿਉਂਦੇ ਰਹਿਣਾ ਤਾਂ ਜ਼ਿੰਦਗੀ ਲੰਮੀ ਚਾਹਣੀ ਆ ਤੇ ਨਹੀਂ ਤਾਂ ਉਹੀ ਗੱਲ ਆ ਜਿਵੇਂ 30 35 ਦਾ ਕਹਿੰਦੇ ਅਭੀ ਪਾਣੀ ਹੈਗਾ ਠੀਕ ਆ ਆਪਣੇ ਕੋਲੇ 10 ਸਾਲ ਪਾਣੀ ਮਸਾਂ ਚੱਲੂ ਜੇ ਇਸ ਹਿਸਾਬ ਨਾਲ ਚੱਲੀ ਗੱਲ 10 ਠੀਕ ਆ ਪਾਣੀ ਆਪਣਾ ਬਚੋ